ਪਤਾ ਕੰਦਾ ਕੰਦਾ ਕੰਦਾ ਚੱਲ ਤੂੰ ਦੱਸ ਤੇਰੇ ਨਾਂ ਦੇ ਮੱਥੇ ਟੇਕੇ ਦੀ ਕੰਦਾ ਤੂੰ ਦੱਸ ਤੇਰੇ ਨਾਲ ਜ਼ਿੰਦਗੀ ਜਿਉਣ ਦੇ ਖਾਬ ਵੇਖੇ ਨਹੀਂ ਸੱਜਣਾ ਵੇਖ ਕੇਂ ਦੇਖਾ ਤਾਂ ਨਾ ਕਰ ਕੀ ਗੱਲ ਅਸੀਂ ਚੇਤੇ ਨਹੀਂ